ਮੈਂ ਛੱਪੀ ਦੇ ਹੋ ਚੱਲੀ ਤੇਰੇ ਤੇ ਛੱਪੀ ਲੱਗੀ ਐ ਤੇਰੇ ਗਾ ਤੇ ਸੀ ਦਿੱਖ ਲੋ ਮੈਨੂੰ ਬਸ ਤੇ ਲੱਪੀ ਐ ਬੋਲੀ ਤੀਨਾ ਟੁੱਟ ਵੀ ਮੈਂ ਸੱਚ ਬੋਲੀਦੀ ਫਿਰਦਿਆਂ ਡਾਲੇਰੇ ਪੈਰਾਂ ਚ ਰੂੜਦੀ ਸ਼ੌਕ ਨਹੀਂ ਉਹ ਮੈਨੂੰ ਤੀਰ Tu one hai ko de koi na Tit ni nu ve tode koi na ਨੀ ਮੈਂ ਉਹ ਵੇਖਿਆ ਮੈਂ ਤੇਰਾ ਜੱਟਾ ਤੋੜ ਕੋਈ ਨਾ ਜਿੱਤੀ ਨੂੰ ਵੇ ਥੋੜੇ ਕੋਈ ਨਾ ਪਿਆਰ ਤੇਰੇ ਬਿਲਾ ਨਕਲੜ ਕੋਈ ਨਾ ਉਹ ਬਸ ਮੈਂ ਹੀ ਕਰਦੀਆਂ ਕੋਈ ਫਿਕਰ ਨਾ ਤੈਨੂੰ ਵੇ ਪਿੱਛੋਂ ਬੈ ਕੇ ਰੋਵੇਂਗਾ ਵਿਆਹ ਕੁਇ ਲੈ ਗਿਆ ਮੈਨੂੰ sa sagar piya